ਸੱਚ ਚੋਰੀ ਲਾਈਆਂ ਗਹਿਰਾਨਾ ਮੈਂ ਤੇਰਾ ਤੂੰ ਰੱਖਿਆ ਪਰਦਾ ਸੀ ਸੱਚ ਪੁੱਛੇ ਤਾਂ ਮਨ ਬਦਲ ਗਿਆ ਤੈਨੂੰ ਪਿਆਰ ਬਥੇਰਾ ਕਰਦਾ ਸੀ ਸੱਚ ਪੁੱਛੇ भी ਮਨ ने कुछ ਤੈਨੂੰ का ਬਥੇਰਾ ਕਰਦਾ ਸੀ ਹੋ ਮੇਰੀਆਂ ਵੀ ਹੋਣੀਆਂ ਦੀ